ਸਾਤਰੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਤੇ ਮੈਂ ਹਾਂ ਤੁਹਾਡਾ ਆਪਣਾ ਸ੍ਰਿੰਦਰ ਸਿੰਘ ਜੇਕਰ ਗੱਲ ਕਰ ਲਈਏ 2022 ਦੀਆਂ ਚੋਣਾਂ ਦੀ ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ ਨੇ ਕੀਤੀ ਮੀਟਿੰਗ ਇਹ ਸਾਡਾ ਫਰਜ਼ ਸੀਗਾ 90 ਦੇ ये ਸਾਡਾ ਫਰਜ਼ ਸੀ ਜੋ ਅਸੀਂ ਉਹਨਾਂ ਲਈ ਕਰਕੇ ਦਿਖਾਇਆ। अगर ਇਹ सोच बाकी लोग भी लेकर लीडर ਲੀਡਰ ले, सोच ਜੇ ਸੋਚ ਨੂੰ ਲੈ ਕੇ ਰਹਿਣ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਸਮਾਜ ਵਿੱਚ पर ਆ ਸਕਦਾ। ਪਰ ਜੋ ਰੱਪਾ ਇਹਦੇ ਲੀਡਰ ਚੁੰ데요 ਜਿਹੜੇ ਵੋਟਾਂ ਤੋਂ ਪਹਿਲਾਂ ਤੁਹਾਨੂੰ ਕਈ ਸਾਰੇ ਵਾਅਦੇ ਕਰਕੇ ਚਲੇ ਜਾਂਦੇ ਨੇ ਫਿਰ 5 ਸਾਲ ਇੱਥੇ ਜੋ ਜਿਹੜੇ ਮੰਤਰੀ रहे ਨੇ ਬ੍ਰਹਮਿੰਦਰਾ ਜੀ ਹੁਣ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਹੈ ਹੁਣ ਮੁੰਡੇ ਨੂੰ ਤੋਰਤਾ ਆ 3-4 ਮਹੀਨੇ ਪਹਿਲਾਂ ਉਹਨੂੰ ਹੁਣ ਕਹਿੰਦਾ ਕਿ ਹੁਣ ਮੈਂ ਤੇ ਮੇਰੀ ਸਿਹਤ ਲਾਉ ਨਹੀਂ ਕਰਦੀ ਹੁਣ ਤੂੰ ਸ਼ੁਰੂ ਹੋ ਜਾ ਸਰ ਗੱਲ ਜੋ ਸੱਚਾਈ ਹੈ ਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਲੋਕਾਂ ਨੇ ਉਹਨਾਂ कि ਤੁਸੀਂ आज ਜਿਹੜੇ ਮੇਰੇ ਨੌਜਵਾਨ ਭਰਾ ਖੜੇ ਨੇ ਪਿੱਛੇ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਨਹੀਂ ਜੀ ਨਹੀਂ ਜੀ ਘਰ ਘਰ ਰੋਜ਼ਗਾਰ ਦਾ ਵਾਦਾ ਕੀਤਾ ਸੀ ਕਿਸੇ ਨੂੰ ਨੌਕਰੀ ਮਿਲੀ ਕਦੇ ਤੁਹਾਡੇ ਵਿੱਚ ਆਏ ਨਹੀਂ ਫਿਰ ਆਪਾਂ ਇਹ ਜian ਨੂੰ ਜਿਹੜਾ बंदा ਇੱਥੇ ਸਿਹਤ ਮੰਤਰੀ ਰਿਹਾ ਹੋਵੇ ਤੇ ਉਹਦੇ ਹਲਕੇ ਵਿੱਚ ਇੱਕ ਸਿਵਲ ਹਸਪਤਾਲ ਤੱਕ ਨਹੀਂ ਇੱਕ ਛੋਟੀ ਜੀ ਡਿਸਪੈਂਸਰੀ ਹੈ ਤ੍ਰਿਪੜੀ ਵਿੱਚ ਜਿੱਥੇ ਇੱਕ ਇਮਰਜੈਂਸੀ ਸਰਵਿਸ ਤੱਕ ਨਹੀਂ ਲਾਗੂ ਕਰ ਸਕਿਆ ਤੁਸੀਂ ਇਹ ਤੋਂ ਕੀ ਆਸ ਕਰ ਸਕਦੇ ਸੀ ਸਿਆਜੇ ਮੁੰਡੇ ਤੋਂ ਹੁਣ ਆਪਾਂ ਕੀ ਆਸ ਕਰ ਸਕਦੇ ਹਾਂ ਇਨਾਂ ਦਾ ਇੱਕੋ ਹੀ ਕੰਮ ਹੈ ਕੋਟਾ ਮੇਲੇ ਆਂਦੇ ਨੇ ਤੁਹਾਡੇ ਕੋਲੇ ਝੂਠੇ ਵਾਦੇ ਕਰਕੇ ਤੁਹਾਡਾ ਭਰੋਸਾ ਲੈ ਲੈਂਦੇ ਨੇ ਥੋੜੀ ਮੋਟਾ ਲੈ ਲੈਂਦੇ ਨੇ ਫਿਰ 5 ਸਾਲ ਤੁਹਾਨੂੰ ਕਿਸਾਂਦੇ ਨੇ ਹਲੋ ਹੁਣ ਇਹ ਸੋਚ ਇਹ ਫੈਸਲਾ ਤੁਸੀਂ ਲੈਣਾ ਹੈ ਕਿ ਆਪਾਂ ਇਹ ਜੇ कि ਆਪਾਂ ਆਪਣੇ ਭੂਮਿਕਾਰੇ ਸੋਚਣਾ ਸਾਡੇ ਪਰਿਵਾਰ ਨੇ 90 ਵਿੱਚ ਵੱਖ कारखाने ਕਾਰਖਾਨੇ ਲਵਾਏ ਸੀਗੇ ਅੱਜ ਵੀ ਆਪਾਂ ਪਟਿਆਲਾ ਸ਼ਹਿਰ 'ਚ ਖੜੇ ਆ ਅੱਜ ਵੀ 90 ਵਿੱਚ ਵੱਧ ਕਾਰਖਾਨੇ ਲੱਗੇ ਨੇ ਜਦਕਿ ਆ ਪਟਿਆਲਾ ਜਿਹੜਾ ਸ਼ਹਿਰ ਹੈ ਇਹ ਮੁੱਖ ਮੰਤਰੀ ਮંત્રી ਕਹਿੰਦਾ ਸੀ ਉਹਦਾ ਹਲਕਾ ਵੀ ਸੀ ਉਹਨਾਂ ਨੇ ਦਿੱਤਾ ਕੀ ਐ ਇਸ ਹਲਕੇ ਨੂੰ ਇੱਥੇ ਤਾਂ ਜਿਹੜੀ ਇੱਕ ਇਨਸਾਨ ਦੀ ਆਮ ਜ਼ਰੂਰਤ ਹੁੰਦੀ ਹੈ ਇੱਕ ਹਸਪੀਟਲ ਦੀ ਰੋਡ ਹੁੰਦੀ ਹੈ ਬੱਚਿਆਂ ਵਾਸਤੇ ਪੜ੍ਹਾਈ ਵਾਸਤੇ ਇੱਕ ਚੰਗੇ ਸਕੂਲ ਦੀ ਰੋਡ ਹੁੰਦੀ ਹੈ ਉਹ ਵੀ ਦਿੱਲੀ ਤੋਂ ਠੱਗਾ ਆਏ ਨੇ ਜਿਹੜੇ ਸਾਡੇ 4 ਸਾਲ ਬਾਅਦ ਚੱਕ ਲੈਣ ਦੇ ਨੇ ਝਾੜੂ ਤੇ ਕੇਜਰੀਵਾਲ ਇੱਕ ਮੌਕਾ ਕੇਜਰੀਵਾਲ ਨੂੰ ਕੇਜਰੀਵਾਲ ਦੀ ਪਹਿਲੀ ਗਾਰੰਟੀ ਦੂਜੀ ਗਾਰੰਟੀ ਤੀਜੀ ਗਾਰੰਟੀ ਇਹ ਜਿਹੇ ਠੱਗਾ ਤੋਂ ਬਚ ਕੇ ਰਹੋ ਜਿਹੜਾ ਕੇਜਰੀਵਾਲ ਹੈ ਉਹ ਸਾਡੇ ਪੰਜਾਬ ਵਾਸਤੇ ਸਭ ਤੋਂ ਮਾੜਾ ਬੰਦਾ ਹੈ ਇੱਥੋਂ ਨਿਕਲ ਜਾ दिल्ली ਪਹੁੰਚਦੇ ਸਰ सुप्रीम कोर्ट ਵਿੱਚ ਅੱਜ ਹੀ कर जाए कि पंजाब का ਦਾ ਧੂਆ ਸਾਡਾ ਦਿੱਲੀ ਦਾ ਵਾਤਾਵਰਨ ਖਰਾਬ ਕਰਦਾ ਕੀ ਗੱਲ ਬਈ ਪ੍ਰਾਣੀ ਕੀ ਗੱਲ ਬਈ ਪ੍ਰਾਣੀ ਗੱਲੀ ਪੰਜਾਬ ਜੀ ਛੜਦੀ ਹੈ ਹਰਿਆਣੇ ਚ ਨਹੀਂ ਛੜਦੀ ਜਾਂ ਪਾਕਿਸਤਾਨ ਚ ਨਹੀਂ ਛੜਦੇ ਉੱਥੋਂ कि पंजाब विच सरकार दिल्ली दे पानी दे मसले हल हो जानगे पंजाब विच तो पल्ला ही पानी नहीं है पल्ला ही सानू पानी दी ਘਾਟ ਹੈ ओ भी ले जान है देखे ने घर-घर दे, रोजगार दे, देखे ने ना लाए ने ना केजरीवाल दी दूसरी गारंटी घर-घर रोजगार दवांगे मैं थोनू दसना चाहना तिन बारी मुख्यमंत्री रहले दिल्ली दा आज तक कुल चार ਲੋਕਾਂ चाली ਨੌਕਰੀਆਂ ਦਿੱਤੀਆਂ ਨੇ ਨੇ ਕੁੱਲ 440 ਉਹਦੇ ਵਿੱਚੋਂ ਵੀ ਅੱਧੇ ਬੱਚੇ ਸੀਗੇ ਉਹਨਾਂ ਦੇ ਵਾਰਸਾਂ ਨੂੰ ਦਿੱਤੀ ਸਾਡੇ ਮਾਤਾ ਪੈਣਾ ਦਾ ਕਹਿੰਦਾ 18 ਸਾਲ ਦੀ ਉਮਰ ਤੋਂ ਹਰੇਕ ਮਹਿਲਾ ਜਿਹਦੀ 18 ਸਾਲ ਤੋਂ ਉਮਰ ਵੱਧ ਹੈ 1000 ਰੁਪਏ ਮਹੀਨਾ ਦੇਵਾਂਗੇ ਅੱਜ ਤੱਕ ਦਿੱਲੀ ਦੀ ਮਹਿਲਾ ਨੂੰ ਤਾਂ 1 ਰੁਪਈਆ ਨਹੀਂ ਦਿੱਤਾ ਜਿ세 ਦਿੱਲੀ ਅਸੀਂ ਇੱਥੇ ਕਰਜਾਈਆਂ ਸਾਡੀ ਸਰਕਾਰ ਕਰਜਾਈ ਹੈ ਉੱਥੇ ਦੇ ਨਹੀਂ ਸਕਿਆ ਇੱਥੇ ਕਿਵੇਂ ਦੇ ਦੂਗਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਗੁਰਦਰਸ਼ਨ ਸਿੰਘ ਜਦ ਪਹਿਲੀ ਵਾਰ ਮੰਤਰੀ ਬਣੇ ਸੀ ਉਹ ਫੂਡ ਸਪਲਾਈ ਦੇ ਮੰਤਰੀ ਬਣੇ ਸੀ ਉਹਨਾਂ ਨੇ ਇੱਕ ਨਵਾਂ ਮਹਿਕਮਾ ਬਣਾਇਆ 510 510 ਦਾ ਮਹਿਕਮਾ ਬਣਾ ਕੇ ਇੱਕੋ ਉਹਨਾਂ ਨੇ 1000 ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਸੀ। ਅਗਰ ਨੀਅਤો ਵਿੱਚ ਸੋਚ ਹੋਵੇ ਤੇ ਆਪਾਂ ਆਪ ਆਪਣੇ ਲੋਕਾਂ ਲਈ ਬਹੁਤ ਕੁਝ ਕਰ ਸਕਦੇ ਹਾਂ। ਪਰ ਅਗਰ ਆਪਾਂ ਇਹ ਜੇ ਨਮਾਇंदे ਚੁਣਾਂਗੇ ਜਿਹੜੇ ਵੋਟਾਂ ਲੈ ਕੇ ਤੁਹਾਡੇ ਕੋਲ ਆਵਾਰਾ ਆਈ ਨਹੀਂ ਤੇੜ ਆਪਣੇ ਆਪਣੇ ਲਈ ਕਦੇ ਕਿ ਇੱਥੇ ਦੇ ਜਿਹੜੇ ਐਮਸੀ ਨੇ ਜਿਹੜੇ ਵੈਸੇ ਤਾਂ ਵੋਟਾਂ ਨਾਲ ਤਾਂ ਜਿੱਤੇ ਨਹੀਂ ਸਰਕਾਰ ਦੇ ਧੱਕੇ ਨਾਲ ਜਿੱਤੇ ਨੇ मार ਦਬਕੇ ਮਾਰਦੇ ਨੇ ਲੋਕਾਂ ਦੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਲੋਕਤੰਤਰ ਵਿੱਚ ਹਰੇਕ ਦਾ ਹੱਕ ਹੈ ਆਪਦਾ ਵਿਚਾਰ ਆ ਕੇ ਸਾਂਝੇ ਕਰਨ ਦਾ ਮੈਂ ਤੁਹਾਨੂੰ ਇੱਕ ਭਰੋਸਾ ਦਿਵਾਉਣਾ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਜਿਹੜਾ ਬੱਬਰ ਸ਼ੇਰ ਹੈ ਬੱਬਰ ਸ਼ੇਰ ਦਾ ਪੁੱਤ थोड़ा ਭਰਾ ਤੁਹਾਡੇ ਨਾਲ ਖੜਾ ਹੈ ਤੁਹਾਡੇ ਤੇ ਆਜ ਆ ਜੇ ਮੈਨੂੰ ਕਹਿ ਦਿਓ ਰਿਜ਼ਲਟ ਆਨਲਾਈਨ ਤੋਂ ਆਹੀ ਐਮਸੀ ਤੁਹਾਨੂੰ ਦਿਖਾਵਾਂਗੇ ਭਜਾਂਦੇ ਇਹਨਾਂ ਨੇ ਲੋਕਾਂ ਦੇ ਕੰਮ ਤਾਂ ਕੀ ਕਰਨੇ ਆ ਲੋਕਾਂ ਦੇ ਧਮਕੇ ਲੋਕਾਂ ਦੇ ਧਮਕੇ ਮਾਰਦੇ ਪਏ ਨੇ ਨਕਸ਼ੇ ਪਾਸ ਕਰਨ ਲਈ ਪੈਸੇ ਲੈਂਦੇ ਰਹੇ ਨੇ ਆ आज सारे जड़े ਇਹਨਾਂ पैसे ਪੈਸੇ ने एक एक ਇੱਕ ਚੀਜ਼ ਦਾ ਆਪਾਂ ਇੱਥੇ पब्लिक ਤੋਂ ਪਬਲਿਕ खुलासा ਸਾਹਮਣੇ ਖੁਲਾਸਾ ਕਰਾਂਗੇ ਜਨ ਅਸੀਂ ਜਨਪਾਇ ਇਮਾਨਦਾਰੀ ਨਾਲ ਸੇਵਾ ਕਰਨੀ ਹੈ ਸਾਂ ਨੂੰ ਕਿਸੇ ਤੋਂ ਡਰ ਨਹੀਂ ਤੁਹਾਨੂੰ ਹੀ ਕੋਈ વિશ્વાસ ਦਿਵਾਣਾ ਇੱਕ ਵਾਰੀ ਮੌਕਾ ਦਿਓ ਇੱਥੇ ਜਿਹੜੀ ਸੀ ਜਿਸ ਦੀ तो ਹੋਵੇ ਤੋ एक ਰਿਸ਼ਵਤਾ ले ਰੁਪਈਆ ये मेरा ਇਹ ਮੇਰਾ है ਨਾਲ जो ਹੈ है पंजाब ਮਾਹੌਲ ਹੈ भी पार्टी ਕਿਸੇ ਵੀ नहीं आ रही ਨਹੀਂ ਆ ਰਹੀ ਕਿਸੇ ਦੀ ਸਰਕਾਰ ਨਹੀਂ ਬਣ ਰਹੀ ਸਰਕਾਰ ਬਣੂਗੀ ਤੇ ਆਜ਼ਾਦਾਂ ਦੇ ਰਾਹੀ ਬਣੂਗੀ ਮੈਂ ਤੁਹਾਨੂੰ ਸਾਰਿਆਂ कि अगर आप ਆਪ ਇੱਕ ਆਜ਼ਾਦ ਉਮੀਦਵਾਰ ਨੂੰ तो ਆ अपने ਉਮੀਦਵਾਰ ਆਪਣੇ ਹਲਕੇ ਲਈ ਬਹੁਤ ਕੁਝ ਕਿੱਟ ਕੇ ਲੈ ਕੇ अपने ਸਕਦਾ ही ਆਪਣੇ ने अगर आप जितने ਆਪਾ ਚੁਤਦੇ ਆ ਸਾਡੀਆਂ ਦੋ ਸ਼ਰਤਾਂ ਨੇ ਕਿ ਅਸੀਂ ਕਿਸੇ ਪਾਰਟੀ ਨੂੰ ਸਮਰਥਨ ਅਗਰ ਦੇਵਾਂਗੇ ਸਭ ਤੋਂ ਪਹਿਲੀ ਸ਼ਰਤ ਹੈ ਇੱਥੇ एक बड़ा ਕਾਰਖਾਨਾ ਲਾਉਗੀ ਜਿੱਥੇ ਘੱਟੋ ਘੱਟ 4 ਤੋਂ 5000 ਸਾਡੇ ਜਿਹੜੇ ਨੌਜਵਾਨ ਭੈਣ ਭਰਾ ਨੇ ਜਿਹੜੇ بے ਰੁਜ਼ਗਾਰ ਤੇ ਉਹਨਾਂ ਨੂੰ ਰੁਜ਼ਗਾਰ ਮਿਲੇ ਦੂਜਾ ਇੱਥੇ ਸਾਡੇ ਇਲਾਕੇ ਵਿੱਚ ਮੈਡੀਕਲ ਫੈਸਿਲਿਟੀਆਂ ਦੀ ਬਹੁਤ ਘਾਟ ਹੈ ਘੱਟੋ ਘੱਟ 5 ਤੋਂ 6 ਡਿਸਪੈਂਸਰੀਆਂ तो ਤੋਂ ਰਜਿੰਦਰਾ ਹਸਪੀਟਲ तक ना जाना ਪਵੇ ਨਾਲ ही ਥੋੜੇ ਬੱਚੋ ਮੈਂ ਇੱਕ ਗੱਲ ਕਹਿਣਾ ਅਸੀਂ ਲੜਾਈ ਤੁਹਾਡੇ ਨੇ ਲੜ ਰਹੇ ਆ ਤੁਹਾਡੇ ਭਵਿੱਖ ਦੀ ਲੜਾਈ ਲੜ ਰਹੇ ਆ ਸਾਡੇ 3.5 ਲੱਖ ਕਰੋੜ ਦਾ ਕਰਜ਼ਾ ਇਹ ਚੜਾਈ ਬੈਠੇ ਨੇ ਅੱਜ ਜਿਹੜੇ ਤੁਹਾਡੇ ਵੱਡੇ ਵੱਡੇ वादे करते ਨੇ मैं ਤੁਹਾਨੂੰ ਅੱਜ ਤੁਹਾਨੂੰ ਸੱਚ ਦੱਸਦੇ ਜਾ ਰਿਹਾ ਕਿ ਕੋਈ ਵੀ ਪਾਰਟੀ ਕੋਈ ਵੀ ਪਾਰਟੀ ਸਰਕਾਰੀ ਨੌਕਰੀ ਨਹੀਂ ਦੇ ਸਕਦੀ ਇਹ ਸਭ ਤੁਹਾਨੂੰ ਝੂਠ ਬੋਲ ਰਹੇ ਨੇ ਕਿਉਂਕਿ ਅੱਜ ਜੋ ਸਰਕਾਰ ਦੀ ਆਰਥਿਕ ਸਥਿਤੀ ਹੈ ਸਾਡੇ ਵਿੱਚੋਂ ਅੱਧੇ ਪੈਸੇ ਸਿਰਫ ਵਿਆਜ ਬਿਨਾਜ ਵਿੱਚ ਜਾਂਦੇ ਨੇ ਅਸੀਂ ਅਸਲ ਦਾ ਇੱਕ ਰੁਪਈਆ ਨਹੀਂ ਮੋੜਿਆ ਨਵੀਆਂ ਨੌਕਰੀਆਂ ਕਿੱਥੋਂ ਦੇਣਗੇ ਡੋਲਾਪੜ ਕਿੱਥੋਂ ਕਰਨਗੇ ਅਗਰ ਆਪਾਂ ਇਮਾਨਦਾਰ ਲੋਕਾਂ ਨੂੰ ਮੋਰੇ ਲਿਆਵਾਂਗੇ ਇਹ ਸਰਕਾਰ ਦੀ ਆਮਦਨ ਵਧੂਗੀ ਆਇਨੀ ਹੈਗਾ ਕਿ ਸਰਕਾਰ ਕੋਲੇ ਸਾਡੇ ਪੰਜਾਬ ਕੋਲੇ ਬਹੁਤ ਕੁਝ ਹੈ ਅਸੀਂ ਸਰਕਾਰ ਦੀ ਆਮਦਨ ਬੜੀ ਵਧੀਆ ਕਰ ਸਕਦੇ ਹਾਂ ਅਸੀਂ ਆਪਣੇ ਜਿਹੜੇ ਸਾਡੇ ਨੌਜਵਾਨ सारे ਨੂੰ ਅਸੀਂ ਸਰਕਾਰੀਆਂ ਨੌਕਰੀਆਂ ਵੀ ਦੇ ਸਕਦੇ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹਨਾ ਆ ਕਾਂਗਰਸ ਪਾਰਟੀ ਦਾ ਪ੍ਰਧਾਨ ਨਵਜੋਤ ਸਿੰਘੂ ਦੇ 2 ਮਹੀਨੇ ਪਹਿਲਾਂ ਇਤਿਆਜ਼ ਦਿੱਤਾ ਸੀ ਕਿ ਆ ਰੇਤੇ ਦਾ ਜਿਹੜਾ ਕੰਮ ਹੈ ਰੇਤ mafia ਜਿਹਨੂੰ ਕਹਿੰਦੇ ਨੇ ਕਿ ਉਸ ਦੀ ਸਾਲਾਨਾ ਆਮਦਨ ਸਰਕਾਰ ਦੀ 14000 ਇਹ ਘੜ ਤੋਂ ਘੜ 40 ਹਜ਼ਾਰ ਕਰੋੜ ਦੀ ਸਨਾ ਨਾਮ ਦਾ ਨਾਉਗੀ ਕਹਿਣ ਦਾ ਭਾਵ ਹੈ ਕਿ 26000 ਕਰੋੜ ਰੁਪਇਆ ਇਹ ਸਿਆਦਾਨ ਇੱਕ ਮਹਿਕਮੇ ਤੋਂ ਦੂਜਾ ਜਿਹੜਾ ਹੈਗਾ ਹੈਲਥ ਸਰਵਿਸਿਜ਼ ਵੀ ਇੱਥੇ ਬਹੁਤ ਵੱਡੀ ਘਾਟ ਹੈ ਇੱਥੇ ਕੋਈ ਸਿਵਲ ਹਸਪਤਾਲ ਨਹੀਂ ਕੋਈ ਗਰੀਬ बंदे जाके ਕੇ ਆਪ ਦਾ ਇਲਾਜ ਕਰਾ ਸਕੀਏ ਪਿੱਛੇ ਮਾਰਾ ਮਾਰੀ ਕਰੋਨਾ ਦੀ ਮਾਰਾ ਵਾਰੀ ਵਿੱਚ ਗਰੀਬ ਬੰਦੇ ने प्राइवेट ਨੁਕਸਾਨ ने ਲੋਕਾਂ ਨੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਨੇ ਲੋਕਾਂ ਨੂੰ ਬਹੁਤ ਲੁੱਟਿਆ ਹੈ बड़ी ਇਸ है या ਇਲਾਕੇ ਵਿੱਚ ਇੱਕ ਹਸਪਤਾਲ ਦੀ ਬੜੀ ਲੋਡ ਹੈ ਜਾਂ ਡਿਸਪੈਂਸਰੀਆਂ ਦੀ ਬੜੀ ਲੋਡ ਹੈ ਸਰ ਤੁਹਾਨੂੰ ਲੱਗਦਾ ਜੀ ਜੋ ਦੇਗੇ ਪਾਰਟੀਆਂ ਮੰਨੀ ਜਾਂਦੀਆਂ ਉਹ ਨਹੀਂ ਹੈ ਜਿਹਦੇ ਬਾਰੇ ਜੋ ਕੋਈ ਤਾਂ ਜਨਤਾ ਦਾ ਫੈਸਲਾ ਹੈ ਹਰਮਣਾ ਔਖਾ ਹੈ ਜਾਂ ਸੌਖਾ ਹੈ ਇਹ ਤਾਂ ਜਨਤਾ ਨੇ ਫੈਸਲਾ ਕਰਨਾ ਹੈ ਤੇ ਜਿਹੜੀ ਪਾਰਟੀਆਂ 75 ਸਾਲ ਵਿੱਚ ਜਰੂਰ 75 ਸਾਲ ਦੀ ਹੈਗੀਆਂ ਜਾਂ ਜਿਹੜੀ ਆ ਨਵੀਂ ਪਾਰਟੀ ਵੀ ਆਈ ਹੈ ਇਹਨਾਂ ਦੇ ਮੁੱਦੇ ਕੀ ਨੇ ਇਹ ਤਾਂ ਲੋਕਾਂ ਨੂੰ ਉਹੀ ਗਲੀਆਂ ਨਾਲੀਆਂ ਵਿੱਚ ਉਜਾ ਕੇ ਤੇ ਅੱਜ ਦਾ जो ਮਾਹੌਲ है लोग ਰਵੈਤੀ ਪਾਰਟੀਆਂ तो ਪਾਰਟੀਵਾਦੀਆਂ ਤੋਂ ਸਾਰਿਆਂ ਤੋਂ ਇਹਨਾਂ ਦਾ ਮਨ ਉੱਠੇ ਹੋਏ ਨੇ ਤੇ ਇਮਾਨਦਾਰ ਲੋਕਾਂ ਨੂੰ ਮੂਰੇ ਲਿਆਉਣ ਦੇ ਸਰ ਆਪ ਜੀ ਦੇ ਜੋ ਆਦੇ ਪਿੱਛੇ ਜੋ ਆਪਣੇ ਜਾਨਦੇ ਹੋ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਦਾ ਰੁਝਾਨ ਮਿਲ ਰਿਹਾ ਜੀ ਤੁਹਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਪਿੰਡਾਂ ਵਿੱਚ ਵੀ ਗਏ ਆਂ ਸ਼ਹਿਰ ਵਿੱਚ लोग उठे गेट नहीं खोल दे जब तक assi oh kehnde अगर assi कोई भी पार्टी तो party to pher assi gate nahi kholna chande jada assi kehnde ha ki assi तो खोल गेट खोल के gate khol ke te sanu andar bhi bulande ne us to lagda hai ki lokan da mann is time badle hoya hai log party partyan to dur ho gaye ne te log change bandyan nu mure leke aanana chande ne